ਰਾਜ ਦੀ ਗੱਲ ਕਿਉਂ ਨਾ ਕਰੀਏ ਅਸੀਂ ਮਾੜਾ ਫੜ ਕੇ ਹਿੰਦੋਕਾਂਡੇ ਕਿਸੇ ਮੱਘਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ ਰਾਜਿਆ ਲੋਹਰੀ ਦੀਆ ਰਾਜਿਆ ਲੋਹਰੀ ਦੀਆ ਲੈ ਤੂੰ ਸਾਡੀ ਸਾਰੀ ਵੇ ਇੱਕ ਅੱਖ ਨਾ ਸਭ ਜਾਣਨ ਜਾਣਦੇ ਕਿ ਲੇ ਕਿੱਥੋਂ ਇਹ ਗੱਲ ਸ਼ੁਰੂ ਹੋਈ ਹੈ ਐਂਡ ਕਿਉਂ ਇਹ ਪੰਗਾ ਚੱਲ ਰਿਹਾ ਹੈ ਇਹ ਗੱਲ ਸ਼ੁਰੂ ਹੋਈ ਹੈ ਦਿਲ ਤੋਂ ਤੇ ਦਿਲ ਤੋਂ ਹੀ ਚੱਲਦੀ ਹੈ ਜਿਹੜਾ ਇੱਜ਼ਤ ਕਰੂਗਾ ਇੱਜ਼ਤ ਪਾ ਨਹੀਂ ਕਰੂਗਾ ਫਿਰ ਖਾ ਲੂਗਾ